ससिकाल जी मैं हां करमजीत अनमोल अज बड़ा भागा वाला दिन है जी एक बहुत बड़ी अनाउंसमेंट हुई है मेरे वीर भगवंत मान बारे सो मेरे वलो भगवंत मान नो दा चेहरा अनाउंस होन ते पंजाब दा सीएम चेहरा अनाउंस होन ते लख लाख मुबारक और मैं किसी पार्टी दी सपोर्ट नहीं कर रहा पर मैं हां जित तक ਭਗਵਾਨ ਜੀ ਮਾਨ ਨੂੰ ਜਾਣਦਾ ਕਿਉਂਕਿ ਸਾਡਾ ਕਾਫੀ ਸਾਲਾਂ ਤੋਂ ਬਾਅਦ ਵਾਸਤਾ ਹੈ ਸਕੂਲ ਟਾਈਮ ਤੋਂ ਮਤਲਬ ਪਲੱਸ 1 ਪਲੱਸ 2 ਤੋਂ ਤੇ ਉਦੋਂ ਤੋਂ ਇਹਨੂੰ ਦੇਖ ਰਿਹਾ ਸੀ ਕਿ ਬਹੁਤ ਹੀ ਇੰਟੈਲੀਜੈਂਟ ਮੁੰਡਾ ਸੀ ਔਰ ਇੱਕ ਆਮ ਪਰਿਵਾਰ ਦਾ ਮੀਡਲ ਫੈਮਿਲੀ ਨੂੰ ਬਿਲੋਂਗ ਕਰਦਾ ਤੇ ਅੱਜ ਸੀਐਮ ਦਾ ਦਾਵੇਦਾਰ ਬਣਿਆ ਸੋ ਬਹੁਤ-ਬਹੁਤ ਬੰਦੇ ਚ ਕੈਲੀਬਰ ਹੋਵੇ ਮਿਹਨਤ ਲਗਨ ਇਮਾਨਦਾਰੀ ਹੋਵੇ कोई भी ਵੀ अचीव कर सकता ਸਕਦਾ ਹੈ ਤੇ ਮੈਨੂੰ ਉਮੀਦ ਹੈ ਕਿ जरूर इस बार पंजाब ਵਾਰ सी ਦਾ ਸੀਐਮ और ਔਰ ਮੈਨੂੰ भी है कि मैं ਮੈਂ ਉਹਦੇ ਨਾਲ ਬਹੁਤ ਸਮਾਂ ਬਤਾਇਆ ਅਸੀਂ ਇਕੱਠਿਆਂ ਨੇ ਬੜਾ ਸਮਾਂ ਬਤਾਇਆ ਸਾਡੀ ਜਿਹੜੀ ਆਰਟ ਦੀ ਲਾਈਨ ਸੀ ਅਸੀਂ ਸੋ ਮੈਂ ਅੱਜ ਵੀ ਕਿਸੇ ਨਾਲ ਗੱਲ ਕਰ ਰਿਹਾ ਸੀ ਕਿ ਜਦੋਂ ਅਸੀਂ ਕਾਲਜ ਪੜ੍ਹਦੇ ਸੀਗੇ ਤਾਂ ਮੈਂ ਉਹਨੂੰ ਉਹਦੀਆਂ ਗੱਲਾਂ ਨੂੰ ਦੇਖਦੇ ਹੋਏ ਉਹਦਾ ਇੰਟਰਸਟ ਦੇਖਦੇ ਹੋਏ ਇਹ ਗੱਲ ਕਹੀ ਸੀ ਕਿ ਭਗਵੰਤ ਇਹ ਲਾਈਨ ਤਾਂ ਤੇਰੀ ਹੈਗੀ ਵੀ ਆਰਟ ਦੀ ਤਾਂ ਬਟ ਤੂੰ ਇੱਕ ਦਿਨ ਬਹੁਤ ਵੱਡਾ ਲੀਡਰ ਬਣੇਗਾ ਤੇਰਾ ਅਸਲੀ ਜਿਹੜਾ ਫੀਲਡ ਆ ਉਹ ਪੋਲਿਟਿਕਸ ਹੈ सो ਦੂਜੀ ਗੱਲ ਇਹ है कि मैं ਸਮਝਦਾ ਕਿ ਜ जो मेरी निजी رائے है ਜਾਂ ਭਗਵੰਤ ਮਾਨ प्यार ਪਿਆਰ ਕਰਨ लोग ਲੋਕ ਇਹ ਸਮਝਦੇ ਨੇ ਉਹ ਜਾਣਦੇ ਨੇ ਚੰਗੀ ਤਰ੍ਹਾਂ ਕਿ ਕੋਈ ਵੀ ਪੋਲੀਟੀਸ਼ੀਅਨ ਹੈ ਜਿਹੜਾ ਵੀ ਇਸ ਲਾਈਨ ਦੇ ਵਿੱਚ ਆਇਆ ਕੋਈ ਵੀ ਐਸਾ ਬੰਦਾ ਨਹੀਂ ਜਿਹੜਾ ਐਮਪੀ हो ਐਮਐਲਏ ਬਣਿਆ ਹੋਵੇ ਤੇ ਉਹਦੀ ਜਾਇਦਾਦ ਘਟੀ ਹੋਵੇ ਇਹ ਇਕੱਲਾ ਪਹਿਲਾ बट ਇਹ पहला इंसान है ਜਿਹੜਾ दो ਵਾਰੀ ਐਮਪੀ ਬਣ ਕੇ ਵੀ ਇਹਦੀ ਜਾਇਦਾਦ ਘਟਦੀ तुरी जा रही है क्योंकि ਇਹਨੇ ਕਦੇ ਕ腐ਸ਼ਨ ਨਹੀਂ ਕੀਤੀ ਸੋ ਮੈਨੂੰ ਲੱਗਦਾ ਆਉਣ ਵਾਲੇ ਸਮੇਂ 'ਚ ਜਦੋਂ ਇਹ ਸੀਐਮ ਬਣਨਗੇ ਤਾਂ ਪੰਜਾਬ ਦੇ ਲਈ ਬਹੁਤ ਵਧੀਆ ਮਾਣ ਵਾਲੀ ਗੱਲ ਹੋ ਪੰਜਾਬ ਦੇ ਲੋਕਾਂ ਲਈ ਬੜੀ ਵਧੀਆ ਗੱਲ ਹੋ ਲੋਕਾਂ ਦੇ ਵਿੱਚੋਂ ਉੱਠਿਆ ਹੋਇਆ ਮੁੱਖ ਮੰਤਰੀ ਬਣੂੰਗਾ ਜਿਹੜਾ ने ਨੇ ਲੋਕਾਂ ਦੇ ਦੁੱਖ ਦਰਦ ਦੇਖੇ ਹੋਏ ਨੇ ਕਿਉਂਕਿ ਜਿਹੜਾ ਆਮ ਘਰ ਦਾ ਜੀ ਹੁੰਦਾ ਉਹਨੂੰ ਪਤਾ ਹੁੰਦਾ ਕਿ ਥੱਲੇ ਵੀ ਲੋਕ ਕਿਵੇਂ ਵੱਸਦੇ ਨੇ ਜਾਂ ਕਿਵੇਂ ਵਿਚਰਦੇ ਨੇ ਸੋ ਉਹਨੂੰ ਤੁਹਾਡੀਆਂ ਦੁੱਖ ਤਕਲੀਫਾਂ ਦਾ ਪਤਾ ਹੈ ਮੇਰੇ ਵੱਲੋਂ ਭਗਵੰਤ